ਹਲੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਕਰਦੇ ਨੇ ਵੀਡੀਓ ਦੀ ਸ਼ੁਰੂਆਤ ਤੇ ਔੜੀਆਂ ਉੱਤਰਿਆ ਵਾ ਮੇਰੇ ਗੋਡੇ ਦੇ ਵਿੱਚ ਬਹੁਤ ਜ਼ਿਆਦਾ ਸੱਟ ਲੱਗੀ ਹੋਈ ਆ ਉਹਦੇ ਕਰਕੇ ਜਿਹੜਾ ਥੋੜਾ ਥੋੜਾ ਨਾ ਔੜੀਆਂ ਉਤਰਨ ਲੱਗੇ ਔਖਾ ਹੁੰਦਾ ਵਾ ਪਰ ਉਤਰ ਜਾਂਦਾ ਤੇ ਰਬਾਹ ਦੀ ਕਿਰਪਾ ਨਾਲ ਅੱਜ ਪੂਰੀ ਜਿਹੜੀ ਧੁੱਪ ਲੱਗੀ ਨਹੀਂ ਤਾਂ ਸੱਚੀ ਦੱਸਾਂ ਤਾਂ ਪੂਰੇ 18 ਦਿਨ ਹੋ ਗਏ ਸੂਰਜ ਜਮਾਂ ਨੀਂਦ ਹੀ ਨਿਕਲਿਆ ਪਰ ਹੁਣ ਜਿਹੜੀ ਆ ਧੁੱਪ ਫਾਈਨਲੀ ਹੋ ਚੁੱਕੀ ਆ ਤੇ ਤੁਹਾਨੂੰ ਆਪਾਂ ਚੱਲੇ ਬਾਜ਼ਾਰ ਤੇ ਗੱਡੀ ਵਾਸ਼ ਕਰਾਉਣੀ ਹੈ ਪਰ ਹੱਲੇ ਨਹੀਂ ਰੋਕੇ ਕਰਾਵਾਂਗੇ ਆਪਣੀਆਂ ਦੋਵੇਂ ਗੱਡੀਆਂ ਜਿਹੜੀਆਂ ਖੜੀਆਂ ਤੁਹਾਨੂੰ ਦਿਖਾਉਣਾ ਵਾ ਅ ਮੇਰੀ ਕਾਰ ਆ ਖੜੀ ਵਰਨਾ ਠੀਕ ਹੈ 2011 ਤੇ 12 ਮਾਡਲ ਆ याद नहीं है एक ਨਹੀਂ अपनी ਇੱਕ ਖੜੀ ਆਪਣੀ ਗੱਡੀ ਆਹ ਸਵਿਫਟ ਡਿਆਰ ਜਿਹੜੀ ਕਿ ਡੈਡੀ ਤੇ ਚਲੋ ਹੁਣ ਆਪਾਂ ਇਹਨੂੰ ਲੈ ਕੇ ਚੱਲਦੇ ਆਂ ਤੇ ਵਿੱਚ ਖਲਾਰਾ ਬਹੁਤ ਜ਼ਿਆਦਾ ਪਿਆ ਹੋਇਆ ਵੇਖੋ ਮਿੱਟੀ ਬਹੁਤ ਜ਼ਿਆਦਾ ਹੋਈ ਆ ਤੇ ਇਹ ਗੱਡੀ ਆਪਾਂ ਪੂਰੀ ਕਰਾਉਣੀ ਹੈ ਵਾਸ਼ ਤੇ ਪਰ ਉਹਨੂੰ ਕਰਾਵਾਂਗੇ ਰੋਕ ਕੇ ਉਸ ਤੋਂ ਪਹਿਲਾਂ ਆਪਾਂ ਨੂੰ ਬਜ਼ਾਰ ਇੱਕ ਦੋ ਨਿੱਕੇ ਮੋٹے ਕੰਮ ਹੈਗੇ ਆ ਤੇ ਉਹ ਆਪਾਂ ਕਰ ਲਾਂਗੇ ਤੇ ਗੱਡੀ ਕਰ ਲੈਨੇ ਕੋਲਡ ਸਟਾਰਟ ਗੱਡੀ ਕੋਲਡ ਸਟਾਰਟ ਕਰ ਲਈ ਤੇ ਇੱਕ ਨਾ ਗੱਡੀ ਦੇ ਵਿੱਚ ਇੱਕ ਚੀਜ਼ ਹੋਰ ਕਰਵਾਉਣ ਵਾਲੀ ਆ ਇਹਦੇ ਤੇ ਤਾਂ ਕਰਕੇ ਆ ਫਿਰ ਬਲੂਥ ਸਪੀਕਰ ਰੱਖਿਆ ਹੋਇਆ ਤੇ ਜੋ ਗੱਡੀ ਸਕੋਰਟ ਸਟਾਰਟ ਕਰਕੇ ਇਹਨੂੰ 2 ਮਿੰਟ ਸਟਾਰਟ ਕਰਦੇ ਆ ਤੇ 2-4 ਮਿੰਟ ਸਟਾਰਟ ਰੱਖਦੇ ਆ ਉਸ ਤੋਂ ਬਾਅਦ ਫਿਰ ਇਹਨੂੰ ਆਪਾਂ ਵਾਸ਼ ਕਰਾਉਣੀ ਆ ਕਿਉਂਕਿ ਆ ਦੇਖੋ ਮਿੱਟੀ ਵਗੈਰਾ ਨਾ ਬਹੁਤ ਜ਼ਿਆਦਾ ਪਈ ਹੋਈ ਆ ਕਿਉਂਕਿ ਜਿਹੜੇ ਡੈਡੀ ਦੀ ਡਿਊਟੀ ਹੈਗੀ ਏ ਜਿਸ ਏਰੀਆ ਦੇ ਵਿੱਚ ਨਾ ਉਧਰ ਮਿੱਟੀ ਵਗੈਰਾ ਜ਼ਿਆਦਾ ਹੈਗੀ ਤਾਂ ਇਸ ਕਰਕੇ ਇਹਨੂੰ ਜਿੰਨੀ ਵੀ ਤੁਸੀਂ ਸਾਫ਼ ਕਰਾ ਲੋਂਗੇ ਤੇ ਇਹ ਵੀ ਆਪਾਂ ਚੇਂਜ ਕਰਵਾ ਲਾਂਗੇ ਬਾਕੀ ਡੈਡੀ ਦੇ ਕੁਛ ਇੱਧਰ ਕਾਗਜ਼ ਵਗੈਰਾ ਪਏ ਆ ਤੇ ਗੱਡੀ ਕਰ ਲਈ ਤੇ ਹੁਣ ਆਪਾਂ ਚੱਲਦੇ ਆਂ ਮਾਰਕੀਟ ਇੱਕ ਦੋ ਕੰਮ ਕਰਦੇ ਆ ਤੇ ਵੈਸੇ ਆ ਵਾ ਹਰਿਆਣਾ ਨੰਬਰ ਮੈਂ ਗੱਡੀ ਲਈ ਹੋਈ ਆ ਇਹਦੀ ਤੇ ਇਹ ਆਪਣੀ ਜਿਹੜੀ ਗੱਡੀ ਆ ਇਹ ਦਿੱਲੀ ਨੰਬਰ ਆ ਕਿਉਂਕਿ ਪੰਜਾਬ ਦੇ ਵਿੱਚ ਯਾਰ ਦਿੱਲੀ ਤੇ ਹਰਿਆਣਾ ਨੰਬਰ ਗੱਡੀਆਂ ਚੱਲਦੀਆਂ ਪੰਜਾਬ ਦੀਆਂ ਵੀ ਹੈਗੀਆਂ ਕਲੋਨੀ ਦਾ ग्राउंड ਤੇ ਉਹ ਆਪਣੀ ਗੈਰਾਜ ਜਿੰਦੇ ਵਿੱਚ ਆਪਾਂ ਗੱਡੀ ਵਗੈਰਾ ਠੱਲੀ ਕਰਦੇ ਆ ਤੇ ਬੈਕ ਮੋੜਦੇ ਆ ਤੇ ਫਿਰ ਆਪਾਂ ਚੱਲਦੇ ਆਂ ਬਾਜ਼ਾਰ ਤੇ ਤੁਹਾਨੂੰ ਮਿਲਦਾ ਮੈਂ ਆਪਦੇ ਕੰਮ ਵਗੈਰਾ ਨਿਬੇੜ ਕੇ ਤੇ ਉਸ ਤੋਂ ਬਾਅਦ ਕਰਦੇ ਆਂ ਆਪਾਂ ਗੱਲਬਾਤ ਲਈ ਆਪਾਂ ਜਿਹੜਾ ਹੈਗਾ ਕੰਮ ਤੋਂ ਫ੍ਰੀ ਹੋ ਗਏ ਹੁਣ ਤੁਸੀਂ मैं ਤੁਹਾਨੂੰ ਦੱਸਦਾ ਵਿੱਚੋਂ ਜਿਵੇਂ ਫ੍ਰੀ ਹੋਇਆ ਸੀ ਘਰੇ ਆਇਆ ਸੀਗਾ ਆਕੇ ਤੇ ਚੇਂਜ ਕੀਤਾ ਤੇ ਹੁਣ ਆਪਾਂ ਫੇਰ ਫ੍ਰੀ ਹੋ ਕੇ ਤੇ ਘਰੇ ਚੱਲੇ ਆ ਤੇ ਆਪਣੇ ਜੋ ਰਿਸ਼ਤੇਦਾਰ ਆਏ ਸੀਗੇ ਕੰਮ ਸੀਗਾ ਉਹਨਾਂ ਦਾ ਕੰਮ ਆਪਾਂ ਕਰਵਾ ਦਿੱਤਾ ਹੈ ਤੇ ਚਲੋ ਹੁਣ ਆਪਾਂ ਚੱਲਦੇ ਘਰੇ ਤੇ ਮਾਤਾ ਜੀ ਵੀ ਆ ਗਏ ਹੋਣਗੇ ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਾਉਣੇ ਆ ਮੇਰੇ ਵੀਰੋ ਆਜੋ ਚੱਲੀਏ ਆਪਾਂ ਘਰ ਆਜੋ ਆਜੋ ਆਜੋ ਤੇ ਮੈਨੂੰ ਗਾਲਾਂ भी पैनिया ਨਹੀਂ ਕਰੋ क्योंकि ਡੈਡੀ ने आख्या ਸੀਗਾ ਵੀ ਗੱਡੀ ਧਵਾ ਲਿਆਈ ਤੇ ਜਿਹੜੀ ਗੱਡੀ ਆ ਮੈਂ ਧਵਾਈ ਨਹੀਂ ਗਈ ਤੇ ਗੱਡੀ ਮੈਂ ਉਦਾਂ ਹੀ ਲਈ ਫਿਰਦਾ ਵਾਂ ਤੇ ਚਲੋ ਕੋਈ ਗੱਲ ਨਹੀਂ ਸੈੱਲ ਲੇਗੇ ਸਾਡੇ ਇੱਧਰ ਬਾਬਾ ਜੀ ਦੀ ਬਣੀ ਹੋਈ ਆ ਆ ਤੇ ਤੁਹਾਨੂੰ ਮੈਂ ਆਪਦੀ ਪਾਰਕਿੰਗ ਸਕਿੱਲ ਵਿਖਾਉਣਾ ਵਾ ਹਾਂ ਠੀਕ ਹੈ ਮੰਮੀ ਆ ਜਿਹੜਾ ਪਤੰਗ ਡਾਈ ਜਾਂਦੇ ਆ ਆ ਵੇਖਿਓ ਆ ਵੇ ਡਾ ਹੁਣ ਡਾਓ ਫੋਟੋ ਨਾ ਥੱਲੇ ਆ ਫੜੋ ਆ ਫੜੋ ਨਾ ਫੋਨ ਫੋਨ ਲੈ ਥੱਲੇ ਜਾ ਕੇ ਪੈਰ ਦੇ ਚੁੱਲ ਜਣਾ ਤੂੰ ਆਪੀ ਯਾਰ ਨਾ ਵੈਸੇ ਨਾ ਪਤੰਗ ਅੱਜ ਖੇਡ ਚੜਾਈ ਜਾਂਦੀ ਆ ਕਿਉਂਕਿ ਨਾ ਹਵਾ ਹੈ ਨਹੀਂ ਕਿ ਜੇ ਜਦੋਂ ਹਵਾ ਹੈ ਨਹੀਂ ਜੇ ਉਹਦਾ ਸੁਆਦ ਨਹੀਂ ਰੁਪਏ ਦੀ ਆਈ ਕਹਿੰਦਾ ਸ਼ਬਦ ਨਹੀਂ ਕਰਾਂ ਮੈਂ ਤੇਰੀ ਪਤੰਗ ਹਵਾ ਵਿੱਚ ਉੱਡਦੀ ਜਾਊਂਗੀ ਮੇਰੀ ਪਤੰਗ ਹਵਾ ਵਿੱਚ ਉਡਦੀ ਜਾਵਗੀ ਧੋਰ ਨਾ ਤੋਛ ਛੱਡਿਓ ਨਹੀਂ ਤੋਟੇ ਜਾਵਗੀ ਨਹੀਂ ਤੋਟੇ ਜਾਵਗੀ ਛੁੱਟ ਗਈ ਮੈਂ ਤੈਨੂੰ ਕਹਤਾ ਜਿੰਨੀ ਦਿਨ ਪੂੰਝਾ ਨਹੀਂ ਨਾ ਪੈਂਦਾ ਦੇ ਵਿੱਚ ਉਨੀ ਦਿਨ ਜਮਾ ਨਹੀਂ ਉੜਦੀ। ਮੈਂ ਧੋ ਕੇ ਪਰ ਨੇਰਾ ਹੋ ਜੂਗਾ ਫਿਰ ਉਹਵੇਂ ਤੋਫਣੀ ਨਹੀਂਗੀ ਚੰਗੀ ਧੋ ਅੰਦਰੋਂ ਹਵਾ ਮਾਰਦੇ ਤੇ ਬਾਹਰੋਂ ਪਾਣੀ। ਪਹਿਲਾਂ ਨਾ ਅਮਰੂਤੀ ਧੋ ਕੇ ਧੋਊਂਗਾ ਵੀ ਦੇਣੀ ਨ ਕਿੰਨਾ ਟਾਈਮ ਲੱਗ ਜੂਗਾ ਅ ਟਾਈਮ 6 ਵਜੇ ਚੱਲੇ ਆ ਹੂੰ ਸਾਢੇ 6 7 ਸਾਢੇ ਕਿਛੇ ਤੱਕ ਦੇ ਦੇ ਅੱਧਾ ਘੰਟਾ ਬਹਿ ਜਾਣਾ ਤੇਰੇ ਕੋਲੇ ਚੱਲ ਹਾਂ ਚਲੋ ਵੀ ਫਾਈਨਲੀ ਬੰਦਾ ਮੰਨ ਗਿਆ ਕਿਉਂਕਿ ਨਾ ਹਨੇਰਾ ਬਹੁਤ ਜ਼ਿਆਦਾ ਹੋ ਗਿਆ ਵਾ ਤੇ ਤੁਹਾਨੂੰ ਮੈਂ ਸਵੇਰੇ ਵੀ ਦੱਸਿਆ ਸੀ ਵੀ ਡੈਡੀ ਕੋਲ ਗਾਲਾਂ ਪੈਣ ਕਿਉਂਕਿ ਗੱਡੀ ਜਿਹੜੀ ਹੈਗੀ ਆਪਾਂ ਧਵਾਈ ਨਹੀਂ ਗਈ ਤੇ ਹੁਣ ਫਾਈਨਲੀ ਜਿਹੜੀ ਆਪਾਂ ਗੱਡੀ ਧਵਾਦੇ ਆ ਤੇ ਕਿਉਂਕਿ ਡੈਡੀ ਜੀ ਨੇ ਸਿਰ ਟਾਈਮ ਨਾਲ ਜਾਣਾ ਵਾ ਤੇ ਮੈਨੂੰ ਉਹਨਾਂ ਨੇ ਕਦੋਂ ਦਾ ਕਿਹਾ ਵਾ ਗੱਡੀ ਧਵਾ ਦੇ ਗੱਡੀ ਧਵਾ ਦੇ ਗੱਡੀ ਧਵਾ ਦੇ ਤੇ ਮੈਂ ਹੁਣ ਉੱਪਰ ਲਾ ਲਾਂ ਤੇ ਫਿਰ ਤੁਹਾਨੂੰ ਮਿਲਦਾ ਵਾਂ ਤਾਂ ਫਾਈਨਲੀ ਆਪਾਂ ਜਿਹੜੀ ਗੱਡੀ ਆ ਉੱਤੇ ਲਾਤੀ ਆ ਤੇ ਪਹਿਲਾਂ ਮਰੂਤੀ ਧੋਣਗੇ ਉਸ ਤੋਂ ਬਾਅਦ ਮੇਰਾ ਨੰਬਰ ਆਊਗਾ ਤੇ ਵੀਰਾ ਉਹਦਾ ਇਹ ਕਹਿੰਦਾ ਕਹਿੰਦਾ ਹਨੇਰਾ ਹੋ ਜਾਊਗਾ ਤੇ ਆ ਰਿਹਾ ਸਾਡਾ ਭਰਾ ਆ ਰਿਹਾ ਸਾਡਾ ਭਰਾ ਹੈ ਜਿਹਨੇ ਆਪਣਾ ਬਹੁਤ ਟਾਈਮ ਦਾ ਇੰਦੇ ਕੋਲ ਆਉਣਾ ਹੁੰਦਾ ਤਾਂ ਇਹ ਉਮੀਦ ਲੈ ਕੇ ਇੰਦੇ ਕੋਲ ਆਇਆ ਸੀ ਕਿਉਂਕਿ ਮੈਨੂੰ ਪਤਾ ਸੀਗਾ ਵੀ ਹੋਰ ਕਿਤੇ ਇੰਨੇ ਟਾਈਮ ਤੇ ਨਹੀਂ ਗੱਡੀ ਨਹੀਂ ਤੇ ਇਹ ਧੋ ਦੂਗਾ ਤੇ ਇਹ ਆਪਣੇ ਹੈਗੇ ਆ ਸਦਰ ਥਾਣੇ ਦੇ ਕੋਲੇ ਜਿਹੜੇ भी ਸਾਡੇ ਏਰੀਏ ਦੇ ਹੈਗੇ ਆ ਜਿਹੜੇ ਗੱਡੀ ਤੋਂ ਆਣੀ ਹੁੰਦੀ ਆ ਤਾਂ ਇਹਨਾਂ ਕੋਲ ਆਇਆ ਕਰੋ ਬਹੁਤ ਵਧੀਆ ਬਾਈ ਗੱਡੀ ਧੋਂਦਾ ਵਾ ਤੇ ਮਰੂਤੀ ਸੰਜੋਕੇ ਦੇ ਏਜੰਸੀ ਸਾਹਮਣੇ ਤੇ ਇੱਧਰ ਗਲੀ ਚ ਆ ਕੇ ਆਹ ਫਾਈਨਲੀ ਮਰੋ ਆਪਣੇ ਮਰੂਤੀ ਧੋਪਰੀ ਆ ਤੇ तो ਧੋਂ ਤੋਂ ਬਾਅਦ ਫਿਰ ਆਪਣੀ ਆਊਗੀ ਵਾਰੀ ਤੇ ਫਿਰ ਉਸ ਤੋਂ ਬਾਅਦ ਆਪਣੀ ਗੱਡੀ ਧੋਂ ਕਿਆ ਤਾਂ ਹੈਗਾ ਬਾਈ ਨੇ ਵੀ ਟਾਈਮ ਨਾਲ ਫ੍ਰੀ ਕਰ ਦੂੰਗਾ ਬਾਕੀ ਦੇਖੋ ਵੀ ਢੇਰਾ ਤਾਂ ਹੋ ਹੀ ਜਾਊਗਾ ਆਪਾਂ ਨੂੰ ਘਰੇ ਜਾਂਦੇ ਜਾਂਦੇ ਤੇ ਚਲੋ ਮਰੂਤੀ ਤੋਂਦੇ ਆ ਉਸ ਤੋਂ ਬਾਅਦ ਫਿਰ ਆਪਣਾ ਨੰਬਰ ਆਊਗਾ ਤਾਂ 7:00 ਵਜੇ ਤੇ ਆਪਣੀ ਵਾਰੀ ਆ ਗਈ ਤੇ ਵੀਰਾ ਹੁਣ ਆਪਣੀ ਕਾਰ ਤੋਂ ਜਾਂਦਾ ਵਾ ਤੇ ਵੈਕਿਊਮ ਮਾਰ ਰਿਹਾ ਕਿਉਂਕਿ ਆ ਮਿੱਟੀ ਬਹੁਤ ਜ਼ਿਆਦਾ ਸੀਗੀ ਤੇ ਮੂੰਗਫਲੀ ਦੇ ਛਿਲਕੇ ਵਗੈਰਾ ਉਦਾਂ ਹੀ ਪਏ ਆ ਤੇ ਹਨੇਰਾ ਵੇਖੋ ਕਿੰਨਾ ਜਿਆਦਾ ਹੋ ਗਿਆ ਉਥੋਂ ਸੜਕ ਤੋਂ ਪਤਾ ਲੱਗੂਗਾ ਵੀ ਕਿੰਨਾ ਹਨੇਰਾ ਹੋ ਗਿਆ 7:00 ਵਜੇ ਤੇ ਸਿਰਫ ਇੱਕ ਡੈਡੀ ਦੇ ਡਰ ਦਾ ਕਰਕੇ ਖੋਫ ਆ ਡੈਡੀ ਤਾਂ ਮੈਨੂੰ ਪਤਾ ਸੀ ਗਾਲ੍ਹਾਂ ਬਹੁਤ ਪੈਣਗੀਆਂ ਤੇ ਚਲੋ ਹੁਣ ਆਪਾਂ ਜਲਦੀ ਜਲਦੀ ਕਾਰ ਧਵਾਉਣੇ ਆ ਤੇ ਉਸ ਤੋਂ ਬਾਅਦ ਚੱਲਦੇ ਆ ਘਰੇ ਫਾਈਨਲੀ ਜਿਹੜੀ ਆਪਣੀ ਕਾਰ ਆ ਧੁੱਤੀ ਹੋ ਜਾਂਦੀ ਆ ਤੇ ਇੱਕ ਚੀਜ਼ ਬੜੀ ਗਲਤ ਹੋ ਗਈ ਉਹ ਕੀ ਹੋਇਆ ਮੈਂ ਜਿਹੜੀਆਂ ਚੱਪਲਾ ਪਾ ਕੇ ਆਇਆ ਉਹ ਆਹ ਪਾ ਕੇ ਆਇਆ ਹਾਂ ਇਹ ਆਵਲੀ ਚੱਪਲਾ ਤੇ ਇਹ ਵਾਲੀ ਚੱਪਲਾ ਕੀ ਆ ਨਾ ਸਪੌ ਹੋ ਗਈਆਂ ਦੂਸਰੀਆ ਇਹਨਾਂ ਚ ਨਾ ਹੁਣ ਪਾਣੀ ਵਗੈਰਾ ਜੱਥਲੋ ਲੱਗ ਗਿਆ ਤੇ ਮੈਨੂੰ ਨਾ ਹੁਣ ਗਿੱਲੀਆਂ ਗਿੱਲੀਆਂ ਜਿਹਾ ਫੀਲ ਹੋਈ ਜਾਂਦੀਆਂ ਤੇ ਪਤਾ ਨਹੀਂ ਹੁਣ ਦੇਖਦੇ ਸੁਕਾਵਾਂਗੇ ਤੇ ਗੱਡੀ ਆਪਣੀ ਉੱਧਰ ਹੋ ਗਈ ਆ ਤਾਂ ਫਾਈਨਲੀ ਆਪਣੀ ਗੱਡੀ ਜਿਹੜੀ ਧੁੱਪ ਗਈ ਆ ਤੇ ਕਿੱਡੀ ਜ਼ਿਆਦਾ ਸੋਹਣੀ ਲੱਗਦੀ ਪਈ ਆ ਵਾ ਤੇ ਵੀਰ ਖੜਾ ਹੁਣ ਉੱਤੇ ਆਪਣੇ ਮਾਰੀ ਜਾਂਦੇ ਆ ਕੱਪੜਾ ਤੇ ਕੱਪੜਾ ਮਾਰ ਕੇ ਤੇ ਫਿਰ ਆਪਾਂ ਚੱਲਦੇ ਆ ਤੇ ਹਨੇਰਾ ਬਹੁਤ ਜ਼ਿਆਦਾ ਹੋ ਗਿਆ ਕਰੋਗਾਲਾ ਤਾਂ ਪਹਿਨਗੇ ਪਹਿਨਗੇ ਤੇ ਚਲੋ ਬਸ ਇਸ ਤੋਂ ਬਾਅਦ ਆਪਾਂ ਸਿੱਧਾ ਤੁਹਾਨੂੰ ਘਰੇ ਜਾ ਕੇ ਹੀ ਮਿਲਦੇ ਆ ਓਕੇ ਮਿੱਤਰੋ ਤਾਂ ਫਾਈਨਲੀ ਜਿਹੜੀ ਤੇ ਬਹੁਤ ਜ਼ਿਆਦਾ ਚਮਕੀ ਜਾਂਦੀ ਹੈ ਹਨਾ नवी ਨਵੀਂ चमकन लग ਲੱਗ ਗਈ ਆ ਤੇ ਹੁਣ ਜਿਹੜੀ ਆਪਾਂ ਨੂੰ ਡੈਡੀ ਜੀ ਤੋਂ ਗਾਲਾਂ ਨਹੀਂ ਪੈਣਗੀਆਂ पूरी ਪੂਰੀ ਗੱਡੀ ਪੂਰੀ ਚਮਕ ਰਹੀ ਆ ਤੇ ਇਹ ਸੀਗੇ ਮੇਰੀ ਅੱਜ ਦੀ ਵੀਡੀਓ ਜੇ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਪੋਰਟ ਜ਼ਰੂਰ ਦਿਖਾਓ